ਰਬ ਤੂੰ ਸਾਡੇ ਉਤੇ ਆਪਣਾ ਰਹਿ ਮੁਬਾਰਕ ਐ ਰਬ ਤੂੰ ਸਾਡੇ ਉਤੇ ਆਪਣਾ ਰਹਿ ਵਖਾ ਬਰਕਤ ਦੇ ਤੂੰ ਸਾਲੂ ਸਾਡੇ ਬਰਕਤ ਦੇ ਤੂੰ ਸਾਲੂ ਸਾਡੇ ਉਤੇ तू साटे ऊते अपना